ਗੱਲ ਕਰਨਿਆ ਭਦੋੜ ਸੀਟ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਹਾਰ ਤੇ ਨਜ਼ਰ ਆਏ ਨੇ ਔਰ ਜਿਸ ਕੈਂਡੀਡੇਟ ਨੇ ਨਹੀਂ ਬਲਕਿ ਰਸ਼ੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਲੱਗੇਗੀ ਜਿੰਨਾਂ ਨੇ ਜਿੰਨਾਂ ਸ਼ਹਾ ਜਿੰਨਾਂ ਦੀਆਂ ਸ਼ਖਸੀਅਤਾਂ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆ ਤਾਂ ਉਹ ਤਸਵੀਰਾਂ ਉਹਨਾਂ ਦੀਆਂ ਲੱਗਣੀਆਂ ਚਾਹੀਦੀਆਂ ਜਿਹੜੇ ਫਾਸੀ ਦੇ ਰਸਤੇ ਉਹ ਇਲਾਕੇ ਦੇ ਵਿੱਚ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕਰਾਉਂਗੇ ਤਾਂ ਦੇਖੋ ਜੀ ਐਜੂਕੇਸ਼ਨ ਦਾ ਜੀ ਸਿਹਤ ਸਹੂਲਤਾਂ ਦਾ ਅਨਪਲਾਈਮੈਂਟ ਨੂੰ ਖਤਮ ਕਰਨ ਦਾ ਇੱਕ ਵੱਡਾ ਚੈਲੰਜ ਲੱਗਦਾ ਹੁੰਦਾ ਜਿਵੇਂ ਕੋਈ ਮੁੱਖ ਮੰਤਰੀ ਸੀਟਿੰਗ ਸਾਹਮਣੇ ਲੜ ਰਿਹਾ ਹੋਵੇ ਕਿਵੇਂ ਲੱਗ ਜੀ ਮਾਜੀ ਕੀ ਕਹੋਗੇ ਜੋ ਭਾਰੀ ਭਾਰੀ ਤਾਦਾਦ ਦੇ ਵਿੱਚ ਆਪ ਜੀ ਦੀ ਸਰਕਾਰ ਆਉਣ ਜਾ ਰਹੀ ਹੈ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਸਭ ਦਾ ਧੰਨਵਾਦ ਸਾਰੇ ਸਾਡੇ ਵਲੰਟੀਅਰਾਂ ਦਾ ਸਾਡੀ ਸਮੁੱਚੀ ਟੀਮ ਦਾ ਅਰਵਿੰਦ जेड़े ਜਿਹੜੇ ਵੱਡੇ ਵੱਡੇ ਲੋਕ ਸੀਗੇ ਜਿਹੜੇ ਰਾਜੇ ਰਜਵਾੜੇ ਸੀਗੇ ਜਿਨ੍ਹਾਂ ਨੇ ਬਰਬਾਦ ਕੀਤਾ ਪੰਜਾਬ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਸਬਕ ਸਿਖਾਇਆ ਗਿਆ ਇਸ ਵਾਰ ਅਰਵਿੰਦ ਕੇਜਰੀਵਾਦੀ ਦੇ ਗੁੱਡ ਗਵਰਨੈਂਸ ਦੇ ਮਾਡਲ ਦੇ ਉੱਤੇ ਐਜੂਕੇਸ਼ਨ ਦੇ ਮਾਡਲ ਦੇ ਉੱਤੇ ਹੈਲਥ ਦੇ ਮਾਡਲ ਦੇ ਉੱਤੇ ਵੋਟ ਪਈ ਔਰ ਭਗਵੰਤ ਮਾਨ ਜੀ ਦਾ ਲਾ ਮਿਸਾਲ ਕੈਰੀਅਰ ਜਿਹੜਾ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਆਪਣੀ ਪੂਰੀ ਜ਼ਿੰਦਗੀ ਲਾ ਬਿਲਕੁਲ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਜਾਂ ਜਿਹਦਾ ਵੀ ਕੋਈ ਸਬੰਧ ਰਿਹਾਗਾ ਨਸ਼ੇ ਦੇ ਨਾਲ ਉਹ ਸਾਰੇ ਜੇਲਾ ਚ ਰੱਖ ਦਿਆਂਗੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਅਨੂ ਪਾ ਜੀ ਕੀ ਹੋਇਆ ਜੋ ਪਾਰੀ एक एक आदमी जीत हो जाए सारे जीतते बहुत बहुत मुबारक सारे पंजाब नु सारे पंजाबी जितने तमाम दुनिया दे विच बसदे है सारे नु बहुत बहुत लगदा के के, के आर्टिस्टन ली भी कलाकारन अली कोई खास सारे अली नहीं आम आदमी पार्टी ਆਮ ਆਦਮੀ ਬੰਦੇ ਲਈ ਜਿਹੜਾ ਆਮ ਆਦਮੀ ਹੈ ਜਿਹੜਾ ਰਿਕਸ਼ੇ ਤੇ ਚੜਦਾ ਹੈ ਇਹ ਭਵੰਤਮਨ ਸਾਹਿਬ ਨੂੰ ਜਿਹੜੇ ਸਾਈਕਲਾਂ ਤੇ ਚੜਦੇ ਜਾਂਦੇ ਨੇ ਰਿਕਸ਼ਿਆਂ ਤੇ ਜਾਂਦੇ ਨੇ ਹਰੇਕ ਦਾ ਦੁੱਖ ਪਤਾ ਹੈ ਸਾ ਬਦਲਾਅ ਆਊਗਾ ਪੰਜਾਬ ਦੇ ਵਿੱਚ ਚੜ੍ਹਦੇ ਸੋ ਇਹ ਤੁਹਾਡੀ ਹੋਰ ਵੀ ਗੱਲ ਕਰਾਵਾਂਗੇ ਸੋ ਬਾਈ ਹੁਣਾਂ ਨਾਲ ਬੀਨੂ ਢਿੱਲੂ ਜੀ ਬੀਨੂ ਢਿੱਲੂ ਜੀ ਨਾਲ ਗੱਲ ਕਰੀ ਲੋਕਾਂ ਦਾ ਟਾਕੀ ਭਗਵੰਤ ਮਾਨ ਦੀ ਕੋਟੀ ਦੇ ਬਹੁਤ ਲਾਈਵ ਭਗਵੰਤ ਮਾਨ ਸਾਹਿਬ ਬਹੁਤ ਜੀ ਵੀ ਕਰਾਵਾਂਗੇ ਅੱਜ मान ਸਾਹਿਬ ਦੀ ਕੋਟੀ ਦੇ ਬਾਹਰ ਅਸੀਂ ਪਹੁੰਚ ਗਿਆ आते oh, हैं